ਮਾਨਯੋਗ ਸਾਹਿਬ ਆਪ ਸਾਹਿਬ ਦੇ ਸੰਮੁਖ ਹੋਣ ਤੋਂ ਪਹਿਲਾਂ ਇਹਨਾਂ ਪੰਜਾਬ ਦੀ ਨੌਜਵਾਨ ਪੀੜੀ ਨੂੰ ਪੰਜਾਬ ਦੇ ਹਿੱਤਾਂ ਨਾਲ ਜੋੜਨ ਲਈ ਕੁਝ ਟੀ-ਸ਼ਰਟਾਂ ਦੀ ਵੰਡ ਕਰਨਗੇ ਮੈਂ ਬੇਨਤੀ ਕਰਾਂਗਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਇਹਨਾਂ ਬੱਚਿਆਂ ਨੂੰ ਮੰਚ ਤੇ ਲਿਆਂਦਾ ਜਾਵੇ ਕਿ ਮਾਨਯੋਗ ਤਿਆਰ ਕਰਨਗੇ ਪੰਜਾਬ ਦੀ ਧਰਤੀ ਨੂੰ ਪੱჭੜ ਤੋਂ ਬਚਾਉਣ ਲਈ ਤੇ ਇਸ ਗੁਲਾਬ ਨੂੰ ਮੁੜ ਖੇੜੇ ਦੇ ਵਿੱਚ ਲਿਆਉਣ ਲਈ ਮੁੱਖ ਮੰਤਰੀ ਸਾਹਿਬ ਇਸ ਇਤਿਹਾਸਕ ਉਪਰਾਲੇ ਨੂੰ ਚਮਕੌਰ ਸਾਹਿਬ ਦੀ ਇਤਿਹਾਸਕ ਧਰਤੀ ਤੋਂ ਆਰੰਭ ਕਰ ਰਹੇ ਹਨ ਮੈਂ ਮਾਨਯੋਗ ਮੁੱਖ ਮੰਤਰੀ ਕਿਓ ਇਹਨਾਂ ਬੱਚਿਆਂ ਨੂੰ ਆਪਣੇ ਕਰ टी ਨਾਲ ਟੀ-ਸ਼ਰਟਾਂ ਦੀ ਵੰਡ ਕਰਨਗੇ ਮੁੱਖ ਮੰਤਰੀ ਸਾਹਿਬ ਦਾ ਪਿੱਛੇ ਖੜੀਆਂ जे पिछे ਵਿਸ਼ੇਸ਼ ਸਨੇਹਾ ਜੇ ਪਿੱਛੇ ਤੁਹਾਡੇ ਕੋਲ ਬੈਠਣ स्टेज ਜਗ੍ਹਾ ਨਹੀਂ ਤਾਂ सामने ਸਟੇਜ ਤੇ ਮੰਚ ਦੇ ਸਾਹਮਣੇ ਆ ਕੇ ਬੈਠ ਜਾਓ ਪੈਣਾ ਬੀਬੀਆਂ ਨੂੰ ਬੇਨਤੀ ਹੈ ਸੀਐਮ ਸਾਹਿਬ ਵੱਲੋਂ ਆਕੇ मंच ਦੇ ਸਾਹਮਣੇ आके बैठन ਬੈਠਣ ਦੀ करो ਕਰੋ ਸਾਹਮਣੇ ਬਲੌਕ 'ਚ ਬੈਠੀਆਂ ਬੀਬੀਆਂ ਉਹ ਪੰਡਾਲ ਦੇ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰਨ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਨੂੰ ਅੱਜ ਇੱਥੋਂ ਹੀ ਉਸ ਇਤਿਹਾਸਕ ਐਲਾਨ ਦੇ ਨਾਲ ਮੁਖਾਤਬ ਹੋਣਾ ਚਾਹੁੰਦੇ ਹਨ ਜੋ ਕਿ ਚਮਕੌਰ ਸਾਹਿਬ ਦੀ ਪਵਿੱਤਰ ਧਰਤੀ मैं ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਇਹਨਾਂ ਬੱਚਿਆਂ ਨੂੰ ਟੀ-ਸ਼ਰਟਾਂ ਵੰਡਣ ਦੀ ਕਿਰਪਾਲਤਾ ਕਰਨਗੇ ਪੰਜਾਬ ਦੇ ਇਹਨਾਂ जिन्ना के ਸਾਡਾ ਸੀਐਮ ਟੀ-ਸ਼ਰਟਾਂ ਨਾਲ ਸੰਵਾਨਿਤ ਕੀਤਾ ਜਾ ਰਿਹਾ ਹੈ ਚਮਕੌਰ ਸਾਹਿਬ ਦੀ ਇਤਿਹਾਸਿਕ ਧਰਤੀ शुरुआत ਇਹ जा रही है ਇਸ ਟੀ-ਸ਼ਰਟਾਂ ਦੀ बाद खरड ਬਾਅਦ ਖਰੜ ਨਾਲ के विकास ਜਿਨ੍ਹਾਂ ਨੂੰ ਕੇ ਵਿਕਾਸ ਚੈੱਕਾਂ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੰਡ ਕਰਨੀ सबतों पहले सरपंच मछली कला मान योग मुख्यमंत्री साहब तो विकास चेक प्राप्त करने के करके स्टेज पे आवन दी कृपालता करें मछली कला मछली कला, कला कालेवाल मुलापुर गरीबदास टियोड़ ਹਿਜਰਾਬਾਦ ਮਾਜਰੀ ਸਾਰੇ ਸਰਪੰਚ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ ਮਛਲੀ ਕਲਾ ਕਾਲੇਵਾਲ ਬੁੱਲਾਪੁਰ ਗਰੀਬਦਾਸ ਮਛਲੀ ਕਲਾ ਕਾਲੇਵਾਲ ਬੁੱਲਾਪੁਰ ਗਰੀਬਦਾਸ ਟਿਓੜ ਖਿਜਰਾਬਾਦ ਮਾਜਰੀ ਕਿਰਪਾ ਕਰਕੇ ਸਾਰੇ ਸਰਪੰਚ ਸੀਐਮ ਸਾਹਿਬ ਤੋਂ ਆਪਣੇ ਪਿੰਡਾਂ ਲਈ ਵਿਕਾਸ ਚੈੱਕ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੋ ਪੰਜਾਬ ਦੇ ਮੁੱਖ ਮੰਤਰੀ ਜੀ ਦੀ ਆਮ ਲੋਕਾਂ ਨਾਲ ਸਾਂਝ ਬਹੁਤ ਹੀ ਨਿੱਗੀ ਹੈ ਕਿ आम ਲੋਕਾਂ ਨਾਲ ਹੀ ਗੱਲਬਾਤ ਕਰਨ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਸਾਡੇ ਸੀਐਮ ਸਾਹਿਬ हमेशा ਕਹਿੰਦੇ ਹਨ ਹਮੇਸ਼ਾ ਸੋਚਿਆ ਬਣਨਾ ਤੁਹਾਡੇ ਪਿਆਰ ਦੇ ਪਾਤਰ ਕਦੇ ਨਾ ਸੋਚਿਆ ਆਪਾਂ ਕਿ ਉਹ ਬਣਦੇ ਜਾਂ ਆਹ ਬਣਦੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਫਿਕਰਮੰਦ ਪੰਜਾਬ ਦੇ ਹਿੱਤਾਂ ਲਈ ਦਰਦਮੰਦ आम ਲੋਕਾਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਕੁਝ ਹੀ ਪਲਾਂ ਵਿੱਚ ਚਮਕੌਰ ਸਾਹਿਬ ਦੀ ਇਸ ਇਤਿਹਾਸਕ ਧਰਤੀ ਤੋਂ 70000 ਤੋਂ ਵਧੇਰੇ ਵਰਕਰਾਂ ਲਈ ਇੱਕ ਬਹੁਤ ਹੀ ਇਤਿਹਾਸਕ ਐਲਾਨ ਕਰਾ ਕੇ ਆ ਰਹੇ ਹਨ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਇਸ ਇਤਿਹਾਸਿਕ ਐਲਾਨ ਤੋਂ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ੇ ਜੈਕਾਰੇ ਨਾਲ ਆਪਾਂ ਇਸ ਇਤਿਹਾਸਿਕ ਧਰਤੀ ਨੂੰ ਗੂੰਜਾਈਏ ਬੋਲੇ ਸੋ ਨਿਹਾਲ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਰਿਕੁਐਸਟ ਕਰਾਂਗਾ ਕਿ ਉਹ ਜੋ ਇਤਿਹਾਸਿਕ ਐਲਾਨ ਅੱਜ ਇਸ ਇਤਿਹਾਸਿਕ ਧਰਤੀ ਤੋਂ ਕਰਨ ਆਏ ਹਨ ਉਹ ਉਸ ਲਈ ਤੁਹਾਡੇ ਰੂਬਰੂ ਹੋਣਗੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਜੀ परम सत्कारयोग, પરમ डिप्टी ਸਾਡੇ ડિપટી મુખ્યમંત્રી પંજાબ નાળાએ سارے મંત્રી સભાન સાબકા મંત્રી સાબ બલબિર્ત સિંહ સਿੱધુજી એમએલએ સભાન ਸਾਡੇ ઇલાકે દે પંચ સરપંચ સભાન ਸਤਕਾਰਯੋਗ ਭੈਣੋ ਤੇ ਭਰਾਵੋ ਵੈਗੁਰੂ ਜੀ का खालसा ਵੈਗੁਰੂ ਜੀ ਕੀ ਫਤਿਹ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਚੋਂ ਆਸ਼ਾ ਵਰਕਰ ਤੇ ਮੀਡੇ ਮੀਲ ਵਰਕਰ ਅੱਜ ਸਾਡੀਆਂ ਭੈਣਾਂ ਇੱਥੇ मैं ਐ ਮੈਂ ਤੁਹਾਨੂੰ ਇਹ ਯਾ सब तो खुशी ਖੁਸ਼ੀ ਦਾ ਦਿਨ ਹੁੰਦਾ ਰਖੜੀ दिन ਦਿਨ ਜਿੱਦਣ ਭੈਣਾਂ ਘਰਾਂ ਦੀਆਂ ਆਜਾ ਜਦੋਂ ਤੁਸੀਂ ਸਾਰੀਆਂ ਸਾਡੇ ਇੱਥੇ ਆਈਆਂ ਚਮਕੌਰ ਸਾਹਿਬ ਹਲਕੇ ਦੇ ਵਿੱਚ ਮੈਂ ਤੁਹਾਨੂੰ ਬਹੁਤ-ਬਹੁਤ ਜੀ ਆਇਆਂ ਆਖਦਾ ਸਵਾਗਤ ਕਰਦਾ ਔਰਤਾਂ ਨੂੰ ਬਰਾਬਰ ਦੇ ਹੱਕ ਦੇਣਾ ਅੱਗੇ ਵਧਾਉਣਾ ਇਹ समाज ਦਾ ਫਰਕ ਹੈ ਫਰਜ ਹੈ ਸਮਾਜ औरत ਵਿੱਚ ਔਰਤ गुरु नानक ਗੁਰੂ ने भी ਨੇ ਵੀ ਕਿਹਾ ਸੇ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਤੁਹਾਡਾ ਮਾਹ ਵਰਗਰ ਰਤਬਾ ਕਿਸੇ ਹੋਰ ਦਾ ਹੋ ਨਹੀਂ ਸਕਦਾ ਮਹਾਪਾਰ ਦੇ ਵਿੱਚ ਜਿਹੜੀ ਸਿੱਤਰ ਤੋਂ ਪੁੱਛਿਆ ਗਿਆ ਕਿ ਤਾ ਉਸ ਨੇ ਜਵਾਬ ਦਿੱਤਾ ਕਿ ਮਾਂ ਦੇ ਪੈਰਾ ਵਿੱਚ ਧਰਤੀ ਤੋਂ ਵੀ ਜ਼ਿਆਦਾ ਵਜਨ ਹੁੰਦਾ ਹੈ ਜੋ ਤੁਸੀਂ ਮਾਂ ਤੋਂ ਮੰਗ ਲੋ ਉਹ ਕਦੇ ਪਿੱਛੇ ਨਹੀਂ رہ ਸਕਦਾ ਉਹ ਸਭ ਕੁਝ ਮਿਲਦਾ ਹੈ ਮਾਂ ਦੀਆਂ ਅਸੀਸਾਂ ਰਾਜ ਬਿਠਾਵਣ ਬਖਸ਼ਣ ਮੁਲਕ ਜ਼ਗੀਰੀ ਮਾਵਾ ਪੈਣਾ ਜਦੋਂ ਅਸ਼ੀਰਵਾਦ ਦਿੰਦੀਆਂ ਤਾਂ वो ਅਸ਼ੀਰਵਾਦ ਕਦੇ रुक ਨਹੀਂ ਸਕਦਾ ਪੁੱਤਰ जेकर जान भी मंगे ਮਾਂ ਦੇ ਕੋਲੋਂ ਨਾ ਨਹੀਂ ਹੁੰਦੀ ਪਰ ਜੇ ਮਾਂ ਨਾ ਕਰ ਦੇਵੇ ਤਾਂ ਰੱਬ ਕੋਲੋਂ ਵੀ ਹਾਂ ਨਹੀਂ ਹੁੰਦੀ ਸੋ ਤੁਸੀਂ ਸਾਰਿਆਂ ਚੱਲ ਕੇ ਸਾਡੇ ਘਰ ਚਮਕੌਰ ਸਾਹਿਬ ਹਲਕੇ ਚ ਆਇਆ ਮੈਂ ਤੁਹਾਡਾ ਬਹੁਤ-ਬਹੁਤ 33% نوکریاں کلا پنجاب دا ایک صوبہ ہے جیہ دے وچ 33% نوکریاں عورتاں لئی رکھوا کیتیاں کلا پنجاب دا صوبہ ہے جیہ دے وچ سرپنچیاں بلاگ سمتییاں ضلع پرشہد ممبر پاور جڑی ہے عورتاں ਬਲੌਗ सम्तिया जिला ਪਰਿਸ਼ਦ ਮੈਂਬਰ ਐਮ ਸੀ ਇਹ ਪੰਜਾਬ ਸਰਕਾਰ ਦੇ पास करके ਪਾਸ ਕਰਕੇ ਸੀ ਔਰਤਾਂ ਨੂੰ ਪਾਵਰ ਦਿੱਤੀ 1000 ਰੁਪਏ ਨਾਲ ਨਹੀਂ ਕੁਝ ਹੋਣਾ ਔਰਤਾਂ ਨੂੰ ਪਾਵਰ ਦੀ ਲੋੜ ਹੈ ਰਾਜ ਵਿੱਚ ਭਾਗੀਦਾਰੀ ਦੀ ਲੋੜ ਹੈ ਰਾਜ ਦੇ ਵਿੱਚ ਹਿੱਸੇਦਾਰੀ ਦੀ ਲੋੜ ਹੈ ਲੱਖਾਂ ਰੁਪਇਆ ਘਰ आएगा ਇਹ हजार ਰੁਪਏ ਦੇ ਜਿਹੜੇ ਜੁਮਲੇ ਦਿੱਤੇ ਜਾ ਰਹੇ ਇਹ ਕਾਫੀ ਨਹੀਂ ਹੈ ਐਸੇ ਕਰਕੇ ਅੱਜ ਤੁਹਾਨੂੰ ਬੁਲਾਇਆ ਗਿਆ ਮੈਂ है ਇਸ ਗੱਲ ਦਾ ਹਾਮੀ ਹੈ ਕਿ ਔਰਤਾਂ ਨੂੰ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਹੈ ਖੇਡਣ ਕੁੱਦਣ ਨੱਚਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਇਸੇ करके ਕਾਂਗਰਸ ਪਾਰਟੀ ਦੀ ਸਿਪਾ ਸਲਾਰ ਜਿਹਦੇ ਕੋਲ ਸਾਰੀ ਪਾਵਰ ਹੈ ਕਾਂਗਰਸ ਪਾਰਟੀ ਦੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਅੱਜ ਇੱਕ ਔਰਤ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਮੈਂ ਇੱਕ ਪ੍ਰੋਗਰਾਮ 'ਚ ਚਲੇ ਗਿਆ ਪ੍ਰੋਗਰਾਮ ਚੱਲ ਰਿਹਾ ਪਗੜੇ ਪਏ ਬੜੀਆਂ ਤਾੜੀਆਂ ਮਾਰੀਆਂ ਮੇਰੇ ਨਾਲ ਇੱਕ ਬੰਦਾ ਬੈਠਾ ਬੜਾ ਖੁਸ਼ ਹੋਇਆ ਤਾੜੀਆਂ गिद्दा शुरू हो गया। ਜਾਂ ਗਿੱਧਾ ਪੈਣ ਲੱਗਿਆ ਮਨੂੰ। ਹੌਲੀ ਦੇ ਕੇ ਕਹਿੰਦਾ ਸਟੇਜ 'ਪਰ ਇਸ ਤਰ੍ਹਾਂ ਕੁੜੀਆਂ ਨੂੰ ਨੱਚਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਮੈਂ ਸੋਚਿਆ ਯਾਰ ਬੜੀ ਮਾੜੀ ਸੋਚ ਦਾ ਬੰਦਾ ਮੇਰੇ ਨਾਲ ਬੈਠਾ ਹੈ। ਮੈਂ ਉਹਨੂੰ ਕਿਹਾ ਕੁੜੀਆਂ ਨੂੰ ਤਾਂ ਨੱਚਣ, ਕੁਦੜ ਖੇਡਣ, ਰਾਜ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਪਰ ਤੇਰੇ सो ਭੈਣੋ ਤੁਸੀਂ ਅੱਜ ਸਾਡੇ ਘਰ ਆਈਆਂ ਮੈਂ ਤੁਹਾਡਾ ਸਵਾਗਤ ਕਰਦਾ ਜਿਸ ਤਰੀਕੇ ਦੇ ਨਾਲ ਸਰਦਾਰ ਬਲਬੀਰ ਸਿੰਘ ਸਿੱਧੂ ਮੰਤਰੀ ਸੀ ਕੋਵਿਡ ਦੇ ਵਿੱਚ ਤੁਸੀਂ ਸਾਰਾ ਕੁਝ ਸਾਂਭਿਆ ਉਹ ਲਾ ਮਿਸਾਲ ਹੈ ਤੁਸੀਂ ਆਪਣੀ ਜ਼ਿੰਦਗੀ ਦਾਤੇ ਲਾ ਕੇ ਖਾਸ ਔਰਤੇ ਪੂਰੇ ਹੈਲਥ ਡਿਪਾਰਟਮੈਂਟ ਨੇ ਕੋਵਿਡ ਨੂੰ ਜਿਸ ਉਸ ਦੀ ਮਿਸਾਲ ਕਿਤੇ ਹੋ ਨਹੀਂ ਸਕਦੀ ਤੁਸੀਂ ਆਸਾਨ ਕੀਤਾ ਪੰਜਾਬ ਦੇ ਲੋਕਾਂ ਨੂੰ ਤੁਸੀਂ ਬਹੁਤ ਵੱਡੀ ਕੁਰਬਾਨੀ ਕੀਤੀ ਕਿਉਂਕਿ ਪਹਿਲਾਂ ਪਹਿਲਾਂ ਤਾਂ ਡਰ ਲੱਗਦਾ ਸੀ ਪਿੰਡ ਵਿੱਚ ਵੀ ਨਹੀਂ ਸੀ ਵੱੜਦੇ ਜਿਹੜੇ ਸੇ ਕਰੋਨਾ ਹੁੰਦਾ ਸੀ ਹੁਣ ਤਾਂ ਮੜੀ ਦੀ ਗੱਲ ਖੁੱਲ ਗਈ ਲੇਕਿਨ ਉਸ ਸਮੇਂ ਤੁਸੀਂ ਸਾਰਾ ਕੁਝ ਕਰਦੇ ਸੀ ਸਾਡੇ ਇੱਥੇ ਅਚਤਾਮਲੀ ਪਿੰਡ ਦੇ ਵਿੱਚ ਸਰਪੰਚ ਦੀ उदा उदा कोई ਉਹਦਾ ਸੰਸਕਾਰ ਕਰਾਉਣ ना ਨਾ ਆਵੇ ऐसे ਐਸੇ ਸੀ ਲੇਕਿਨ ਤੁਹਾਡੇ हेल्थ ਨੇ ਹੈਲਥ ਦਿਆਂ भी ਉਹਦਾ ਸੰਸਕਾਰ ਵੀ ਕੀਤਾ ਉਹਦੀ ਬਾਡੀ ਵੀ ਸੰਭਾਲੀ ਪੂਰਾ ਪ੍ਰੋਟੋਕੋਲ ਲਾਗੂ ਕੀਤਾ ਵਰਦੀ ਪਾ ਕੇ ਸਾਰਾ ਕੁਝ ਕੀਤਾ ਜੋ ਕਰਨਾ ਚਾਹੀਦਾ ਸੀ ਇਹ ਸੇਵਾ ਤੁਹਾਡੇ ਇਸੇ ਆਈ मेरे ਘਰ ਦੇ ਵਿੱਚ ਸਭ ਤੋਂ ਵੱਡੀ ਸਪਾਰਸ਼ ਤੁਹਾਡੀ ਮੇਰੀ है ਵਾਲੀ ਹੈ ਉਹ ਰਾਜਨੀਤੀ ਦੇ ਵਿੱਚ ਹਿੱਸਾ ਮੇਰਾ ਵੀ ਪਸੰਦ ਨਹੀਂ ਕਰਦੀ ਆਪ ਤੱਕ ਲਿੰਦੀ ਹੋ ਨਹੀਂ ਅੱਜ ਮੈਂ ਬੜਾ ਜੋਰ-ਜੂਰ ਲਾ ਕੇ ਉਹਨੂੰ ਸਟੇਜ ਪਰ ਬੁਲਾ ਕੇ ਲਿਆ ਆ ਮੈਂ ਕਿਹਾ ਜਿਨ੍ਹਾਂ ਦੀ ਰੋਜ਼ ਸਪਾਰਸ਼ ਕਰਦੀ ਰਹਿੰਦੀ ਹੈ ਉਹਨਾਂ ਨੂੰ ਅੱਜ ਮੈਂ ਬੁਲਾਇਆ ਹੋਇਆ ਤੂੰ ਵੀ ਚੱਲ ਸੋ ਅੱਜ ਉਹ ਹੁਣ ਇਹਨੂੰ ਕਿਤੇ ਇਲੈਕਸ਼ਨ ਨਾਲ ਲੜਾ ਦੇ ਉਹ ਤੇ ਮੇਰਾ ਪੱਤਾ ਸਾਫ ਹੋ ਜੇ ਇਹਨੇ ਕਦੇ ਰਾਜਨੀਤੀ ਚ ਮੈਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਲੇਕਿਨ ਜੇ ਲੜ ਲਵੇ ਤਾਂ ਮੈਂ ਇਸਤੇ ਜ਼ਿਆਦਾ ਕੁਝ ਨਹੀਂ ਹੋਊਂਗਾ ਮੈਂ ਘਰ ਦਾ ਕੰਮ ਕਰਲੇ ਕਰੂੰਗਾ ਸੋ ਚੰਗੀ तरक्की ਘਰ ਦੇ ਜੇ ਘਰ ਦੀ ਔਰਤें ਦੂਰ ਦੂਰ ਕਰੀ ਜਾਵੇ ਆਏ ਆਏ ਗਏ ਨੂੰ ਤਾਂ ਵੋਟਾਂ ਕਿਹਨੇ ਪਾਉਣੀਆਂ ਜਦ ਤੱਕ ਚੰਗੀ ਮਾਂ ਚੰਗੀ ਪਤਨੀ ਚੰਗੀ ਭੈਣ ਘਰ ਦੇ ਵਿੱਚ ਨਾ ਹੋਵੇ ਸਮਾਜ ਦੇ ਵਿੱਚ ਕਦੇ ਵੀ ਤੁਹਾਡੀ ਸਮਾਨਤਾ ਤੇ ਮਾਨਤਾ ਹੋ ਹੀ ਨਹੀਂ ਸਕਦੀ ਇਹ ਮੇਰਾ ਪੱਕਾ ਇਰਾਦਾ ਹੈ ਇਹ ਮੈਂ ਘਰ ਦੇ ਵਿੱਚ ਬੈਠ ਕੇ ਦੇਖਿਆ ਜੇ ਨਹੀਂ ਮੇਰੀ ਮਾਂ ਚੰਗੀ ਸੀ ਤਾਂ ਲੋਕਾਂ ਨੇ ਮੇਰੇ ਬਾਪੂ ਨੂੰ ਤੇ दो बार ਮਿਊਸਪਲ कमेटी ਦਾ ਪ੍ਰਧਾਨ ਬਣਿਆ ਆਜ਼ਾਦ ਜਿੱਤੇ जे ਜੇ ਔਰਤਾ ਚੰਗੀਆਂ ਹੋਣ ਕਰਦੇ ਵਿੱਚ ਤਾਂ ਘਰ ਦੀ ਤਰੱਕੀ ਹੁੰਦੀ ਹੈ ਤੁਸੀਂ ਚੰਗੀਆਂ ਹੋ ਉਹ ਇੱਥੇ ਤੇ ਬੜੇ ਨਾਰੇ ਵੱਜ ਰਹੇ मैं भी ਸ਼ਕਤੀ ਮੈਂ ਵੀ ਇਹਦਾ ਬਹੁਤ ਸਮਰਥਕ ਹੈ ਮੈਂ ਵੀ ਨਾਰਾ ਲਾ ਨਾਰੀ ਸ਼ਕਤੀ ਜਿੰਦਾਬਾਦ ਮੈਡਮ ਚਰਨਜੀਤ ਸਿੰਘ ਚੰਨੀ ਜਿੰਦਾਬਾਦ हो, ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਸੋ ਅੱਜ ਤੁਸੀਂ ਜਿਸ ਮਸਲੇ ਚ ਆਏ ਹੋ ਮੈਨੂੰ ਭੈਣਾ ਨੇ ਹੁਕਮ ਕਰਿਆ ਮਿਲ ਕੇ ਕਿ 22000 ਪੰਜਾਬ ਦੇ ਵਿੱਚ ਆਸਾ ਤੇ ਇਹਨਾਂ ਨੂੰ ਸਿਰਫ ਤੇ ਸਿਰਫ ਜਿਹੜਾ ਇਹ ਕੰਮ ਕਰਦੇ ਉਹਦੇ ਵਿੱਚ ਕਮਿਸ਼ਨ ਮਿਲਦਾ ਹੈ ਕਮਿਸ਼ਨ 5 7 7 8 10000 ਰੁਪਿਆ ਹੁੰਦਾ ਹੈ ਕਮਿਸ਼ਨ ਦੇ ਨਾਲ ਹੋਰ ਕੁਝ ਨਹੀਂ ਮਿਲਦਾ ਇਹ हां कितने भी पैसे बाजदे थो कमीशन दे ही बाजदे चाहे वो एक 1000 बाजदा चाहे 1500 चाहे 2000 आवाज नहीं सुनदी के क्या कहना चाहंदिया मेनू पता नहीं है ता कर रही मतलब ये है के थोनू कमीशन ए है जेड़ा तुसी घर ते रोज जानदियां कराया सूट प्रेस करना अपने ऊपर खर्चा ओ भी पूरा नहीं होता मेनू पता मेरे ਘਰ थोड़ा एजेंट ਬੈਠਾ सारा कुछ ਦੱਸਦਾ ਮੈਨੂੰ सो ਫੈਸਲਾ जो जिस तरीके ਦੇ ਨਾਲ ਸਾਨੂੰ ਤੁਹਾਡੇ ਲੀਡਰਾਂ ਨੇ ਕਿਹਾ ਉਹ ਐਸੀ ਅੱਜ ਐਲਾਨ ਕਰ ਰਹੇ ਹੈ 14 64 ਕਰੋੜ 25 ਲੱਖ ਦਾ ਤੋਹਫਾ ਤੁਹਾਨੂੰ ਦੇ ਰਹੇ ਹੈ 2500 ਰੁਪਿਆ ਮਹੀਨਾ ਪੱਤਾ ਵੀ ਤੁਹਾਨੂੰ ਮਿਲੇ ਤੇ ਅਗਲੀ ਗੱਲ ਇਹ ਕਿ 10 ਮਹੀਨਿਆਂ ਦੀ ਹੀ ਤੁਹਾਨੂੰ ਪੈਸੇ ਮਿਲਦੇ ਐ 12 ਮਹੀਨਿਆਂ ਦੇ ਨਹੀਂ ਮਿਲਦੇ ਇਹ ਵੀ ਤੁਹਾਡੇ ਵਿੱਚ ਹੀ ਐ ਨਾ ਨਹੀਂ ਉਹ ਦੂਸਰਿਆਂ ਦੇ ਨਾਲ ਐ ਉਹ ਦੂਸਰਿਆਂ ਦੇ ਨਾਲ ਤੇ 2500 ਰੁਪਏ ਦਾ ਅਸੀਂ ਪੱਤਾ ਦੇ ਕਰਾਂਗੇ ਤੇ ਨਾਲ 5 ਲੱਖ ਦੀ ਹੈਲਥ ਕੈਸ਼ਲੈਸ ਇੰਸ਼ੋਰੈਂਸ ਤੁਹਾਡੀ کیونکہ बड़ा رسکی काम ਤੁਸੀਂ کر دیو اے بہت ضروری ہے تے اس دے نال پرشوتا چھٹی کیونکہ عورتاں نے ایسی بھی عورتاں دے گھر جنمے عورتاں تو جنمے او دے واسطے چھٹی چاہی دی ہے او پرشوتا چھٹی بھی تھوڑی ایسی سانکشن کر رہے ہیں کہ اگے تو جدوں بھی لوڈ ہے تا ملے کرے گی ये भी थोड़ा ਐਸੀ ਫੈਸਲਾ कर लिया ਸੋ ਤੁਹਾਨੂੰ ਬਹੁਤ बहुत ਮੁਬਾਰਕ ਇਸ ਦੇ ਨਾਲ ਹੀ ਅੱਜ ਸਾਡੇ ਕੋਲ 19300 ਸਕੂਲਾਂ ਦੇ ਵਿੱਚ 42205 ਮਿੱਡੇ ਮੀਲ ਵਰਕਰ ਲੱਗੇ ਹੋਏ ਆ ਜਿਹੜੇ ਤੁਹਾਡੇ ਵਿਚਕਾਰ ਆ ਕੇ ਬੈਠੇ ਇਹ ਜਿੰਨੀਆਂ ਤਾੜੀਆਂ ਵੱਜਦੀਆਂ ਉਹਨਾਂ ਦੇ ਆਈਆਂ ਭੈਣਾ ਦੀਆਂ ਪਰ ਇਹਨਾਂ ਨਾਲ ਬੜਾ ਨਿਆਂ ਹੋ ਰਿਹਾ ਇਹਨਾਂ ਨੂੰ 2200 ਰੁਪਇਆ ਸਿਰਫ ਮਿਲਦਾ ਜਿਹਦੇ ਚੋਂ 1600 ਰੁਪਇਆ ਪੰਜਾਬ ਸਰਕਾਰ ਪਾਉਂਦੀ ਹੈ 600 ਰੁਪਇਆ ਕੇਂਦਰ ਸਰਕਾਰ ਪਾਉਂਦੀ ਹੈ ਲੇਕਿਨ 10 ਮਹੀਨਿਆਂ ਵਾਸਤੇ ਮਿਲਦਾ 12 ਮਹੀਨਿਆਂ ਦਾ ਪੂਰਾ ਨਹੀਂ ਮਿਲਦਾ ਸੋ ਐਸੀ ਇਹਨਾਂ ਦੇ ਨਾਲ ਮਿਲ ਕੇ ਫੈਸਲਾ ਕੀਤਾ ਹੈ ਕਿ 2200 ਦੀ ਜਗ੍ਹਾ ਇਹਨਾਂ ਨੂੰ 3000 ਰੁਪਇਆ ਮਹੀਨਾ ਮਿਲੇ ਕਰੇਗਾ ਤੇ ਨਾਲ ਨਾਲ 10 ਮਹੀਨਿਆਂ ਦੀ ਜਗ੍ਹਾ 12 ਮਹੀਨੇ ਹੀ ਮਿਲੇਗਾ ਇਹਦੇ ਨਾਲ 60 ਕਰੋੜ ਰੁਪਏ ਦਾ ਤੋਹਫਾ ਅੱਜ ਤੁਹਾਨੂੰ ਦੇ ਰਿਆ ਇਹ ਪਹਿਲੀ ਤਰੀਕ ਤੋਂ ਚਾਲੂ ਹੋ ਜਾਣਾ ਅਗਲੇ ਮਹੀਨੇ ਤੇ ਮਿਲੇ ਕਰਨਗੇ ਜਦ 12 ਮਹੀਨੇ 3000 ਰੁਪਏ ਮਿਲਣਾ ਹੈ ਇਹਦਾ ਮਤਲਬ 10 ਮਹੀਨਿਆਂ ਦਾ 3600 ਰੁਪਏ ਮਹੀਨਾ ਹੋ ਗਿਆ ਤੁਹਾਡਾ 2200 ਤੋਂ ਵਧਾ ਜਿਹੜਾ ਕਿ 12 ਮਹੀਨਿਆਂ ਤਹਾਨੂੰ 3000 ਰੁਪਏ ਮਿਲੇ ਕਰਨਾ ਇਸ ਦੇ ਨਾਲ ਹੀ ਇਹਨਾਂ ਨੂੰ ਵੀ ਜੇ ਪਰਸੂਤਾ ਛੁੱਟੀ ਦੀ ਜ਼ਰੂਰਤ ਹੈ ਤਾਂ ਇਹਨਾਂ ਨੂੰ ਮਿਲੇ ਕਰੇਗੀ ਤੇ ਅੱਜ ਮੈਂ ਤੁਹਾਨੂੰ ਇਹ ਐਲਾਨ ਕਰਕੇ ਆਪਣੀ ਕੈਬਨਿਟ ਦਾ ਤੁਹਾਡੇ ਮੰਤਰੀ ਸਾਹਿਬ ਦਾ ਤੇ ਸਾਬਕਾ ਮੰਤਰੀ ਸਾਹਿਬ ਦਾ ਤੇ ਧੰਨਵਾਦ ਕਰ ਰਿਹਾ ਕਿ ਮੇਤੋ ਬਹੁਤ तो बहुत चंगा ਨੇ ਕਰਾਇਆ कराया ਸਾਰਿਆਂ ਦੀ ਨੂੰ ਬਹੁਤ-ਬਹੁਤ ਵਧਾਈ ਪਰਮਾਤਮਾ ਤੁਹਾਨੂੰ ਤਰਕੀਆਂ ਬਖਸ਼ੇ ਤੁਹਾਨੂੰ ਅਗਾ ਵਧਾਵੇ ਤੁਹਾਡੇ ਪਰਿਵਾਰ ਤਕੜੇ ਹੋਣ ਤੁਹਾਡੇ ਪਰਿਵਾਰਾਂ ਦੇ ਵਿੱਚ ਪੜ੍ਹਾਈ ਆਵੇ ਤੁਹਾਡੇ ਮੁੰਡੇ ਅੱਗੇ ਨੂੰ ਚਰਨ ਜੀ ਚੰਨੀ ਮੰਗੂ ਅੱਗੇ ਵਧਣ ਮੁੱਖ ਮੰਤਰੀ 8 ਤੇ IAS IPS ਬੰਦ ਜਦ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਕਿਉਂਕਿ ਤੁਸੀਂ ਵੀ ਸਾਰੇ ਲਗਭਗ ਗਰੀਬ ਪਰਿਵਾਰਾਂ ਚੋਂ ਜਦ ਤੱਕ ਮਿਡਲ ਕਲਾਸ ਦੇ ਹੋ ਜਦ ਤੱਕ ਸਾਡੇ ਪਰਿਵਾਰਾਂ ਦੇ ਵਿੱਚ ਚੰਗੀ ਪੜਾਈ ਨਹੀਂ ਆਉਂਦੀ ਜਦ ਤੱਕ ਸਾਡੇ ਪਰਿਵਾਰ ਤਰੱਕੀ ਨਹੀਂ ਕਰ ਸਕਦੇ ਇਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਚ ਚੰਗੀ ਪੜਾਈ ਦੇ ਸਾਧਨ ਚੰਗੀ पढ़ाई ਦਾ सिस्टम ਤਿਆਰ करना ਹੈ ਉਹਦੇ ਵਾਸਤੇ ਅਸੀਂ पूरा प्रोग्राम ਪ੍ਰੋਗਰਾਮ ਚਾਕ ਆਊਟ ਕੀਤਾ ਹੈ ਸਮਾਂ ਮਿਲਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਰਾਂਗੇ ਕਈ ਕਹਿੰਦੇ ਜੀ ਆਮ ਆਦਮੀ ਵਾਲੇ ਕਹਿੰਦੇ ਤੁਸੀਂ ਅਕਾਲੀ ਵੀ ਦੇਖ ਲੇ ਕਾਂਗਰਸੀ ਵੀ ਦੇਖ ਲੇ ਐਤ ਕੀ ਸਾਨੂੰ ਦੇਖੋ ਮੈਂ ਕਹਿੰਦਾ ਵੀ ਤੁਸੀਂ ਬਾਦਲ ਵੀ ਦੇਖ ਲਿਆ ਕੈਪਟਨ ਵੀ ਦੇਖ ਲਿਆ ਸਾਨੂੰ ਤਾਂ ਦੋ ਢਾਈ ਮਹੀਨੇ ਹੀ ਐਸੀ ਉਹ ਕੰਮ ਕਰਦੇ ਆ ਜਿਹੜੇ ਐਸੀ ਗਰੀਬੀ ਦਾਅਵੇ ਦੇ ਵਿੱਚ ਹੰਡਾਏ ਐ ਮੁਸ਼ਕਲਾਂ ਹੰਡਾਈਆਂ ਮਿਡਲ ਕਲਾਸ ਦੇ ਵਿੱਚ ਹੰਡਾਈਆਂ ਉਹਨਾਂ ਮਸਲਿਆਂ ਦਾ ਹੱਲ ਕਰਨਾ ਤੇ ਅੱਜ ਇੱਕ ਬਹੁਤ بڑے ਮਸਲੇ ਦਾ ਹੱਲ ਜਿਹੜਾ ਤੁਹਾਡਾ ਮੈਂ ਕਰਿਆ ਸਾਡੀ ਕੈਬਨਿਟ ਨੇ ਕੀਤਾ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈ ਹੋਵੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਫੇਰ ਵੀ ਅੱਜ ਤੇ ਇੱਕ ਗੱਲ ਲਿਖ ਲੋ ਕਿ ਜਿੱਦੀ ਕੋਈ ਸਪਾਰਸ਼ ਨਹੀਂ ਉਹਦੀ ਚਰਨ ਜੀ ਚੰਨੀ ਸਪਾਰਸ਼ ਆਸ਼ਾ ਵਰਕਰ ਤੇ ਮਿੱਡੇ ਮੇਲ ਵਰਕਰ ਮੇਰੀਆਂ ਸਕੀਆਂ ਪੈਣਾ ਮੈਂ ਇਥੋਂ ਤੋਂ ਰਖੜੀ ਬਣਾਉਣ ਆਲਾ ਤੁਸੀਂ ਮੇਰੇ ਘਰ ਆਣਾ ਤੁਹਾਡਾ ਭਾਈ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ